ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇੱਕ ਹੋਰ ਪਰਿਵਾਰ ਦਾ ਮੈਂਬਰ ਉਹਦੇ ਘਰ ਪਚਾ ਰਹੇ ਆ ਇਹ ਬੱਚਾ ਜਿਹਦਾ ਨਾਮ ਨੀਰਜ ਆ ਇਹ ਮਹਾਲੀ ਤੋਂ ਗੁੰਮਿਆ ਹੋਇਆ ਸੀ ਬੱਚਾ ਤੇ ਸਾਨੂੰ ਸਮਰਾਲੇ ਤੋਂ ਜਿਹੜੇ ਵੀਰ ਛੱਡ ਕੇ ਗਏ ਸੀ ਉਹਨਾਂ ਨੇ ਕੀ ਨਾਮ ਆ ਰਜਿਸਟਰ ਚਾੱਕ ਕੇ ਲਿਆਈਂ ਗਾ ਕੇ ਤੇ ਹਾਂ ਵੀ ਵੇ ਕੌਣ ਹੈ ਫੋਟੋ ਕਿਸ ਕੀ ਹੈ ਕਿਸ ਦੀ ਫੋਟੋ ਹੈ ਇਹ ਫੋਟੋ ਕਿਸ ਕੀ ਹੈ ਜੇ ਕੌਣ ਹੈ ਤੂੰ ਮੈਂ ਆ ਜਾ ਆ ਜਾ ਹਰਿੰਦਰ ਕੁਮਾਰ ਆ ਜਾਓ ਇਹ ਬੱਚਾ ਸਾਨੂੰ ਜੰਗਲ ਦੇ ਨਮਾਇਕ ਪਲਾਟ ਦੇ ਵਿੱਚ ਪਿਆ ਮਿਲਿਆ ਸੀਗਾ ਸਮਰਾਲੇ ਤੋਂ ਕੁਝ ਵੀਰਾਂ ਨੇ ਸਾਨੂੰ ਫੋਨ ਕੀਤਾ ਉਹ ਇੱਥੇ ਲੈ ਕੇ ਆ ਗਏ ਇਹਨੂੰ ਵੀਰ ਨੂੰ ਜਦੋਂ ਇਹਦਾ ਬੁਲਾਇਓ ਉਹਨਾਂ ਨੂੰ ਬੁਲਾਇਓ ਇਹਨਾਂ ਦੇ ਪਰਿਵਾਰ ਨੂੰ ਬਾਹਰ ਆ ਜਾ ਵੀਰੇ ਤੇ ਉਹ ਵੀਰ ਸਾਡੇ को ਇੱਥੇ ਸਮਰਾਲੇ ਤੋਂ ਰਾਤ ਨੂੰ ਲੈ ਕੇ ਆਏ ਇਹਨੂੰ ਬੱਚੇ ਨੂੰ ਅਸੀਂ ਸੰਗਤ ਦੇ ਸਾਹਮਣੇ ਵੀਡੀਓ ਸ਼ੇਅਰ ਕੀਤੀ ਇਹ ਭੱਜੀ ਜਾਂਦਾ ਸੀ ਮੈਂਟਲੀ ਅਫਸੈਟ ਸੀ ਬਿਲਾਓ ਇਹਨਾਂ ਦੇ ਨਾਲ ਤੇ ਇੱਧਰ ਬੈਠੇ ਆ ਵੀਰੇ ਤੇ ਹੁਣ ਅੱਜ ਪਰਿਵਾਰ ਇਹਨਾਂ ਨੂੰ ਲੈਣ ਲਈ ਆਇਆ ਉਹ ਇਹ बच्चा ਗੁੰਮਿਆ ਸੀਗਾ ਤੇ ਅੱਜ 9 ਅਗਸਤ ਹੋ ਗਈ ਆ ਵੇਖੋ ਕਿਦਾਂ ਕੁਦਰਤ ਆਪਣਾ ਕੰਮ ਕਰਦੀ ਆ ਇਹ ਬੱਚਾ ਇੰਨਾ ਮੈਂਟਲੀ ਅਫਸੈਟ ਸੀ ਆਪਣਾ ਨਾਮ ਵੀ ਨਹੀਂ ਸੀ ਦੱਸ ਪਾ ਰਿਹਾ ਪਰ ਅੱਜ ਨਿਰਜ ਇੱਥੇ ਨਿਰਜ ਇੱਥੇ ਆ ਪਰ ਅੱਜ ਗੁਰੂ ਦੀ ਕਿਰਪਾ ਨਾਲ ਇਹ अज ਇਹ ਵੀਰ ਦੇ ਪਰਿਵਾਰਕ ਮੈਂਬਰ ਬੱਚੇ ਨੂੰ ਲੈਣ ਲਈ ਪਹੁੰਚ ਗਿਆ ਇੱਥੇ ਦੇਖੋ ਜਦੋਂ ਵੀ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ ਚੰਗਾ ਹੋਣਾ ਹੁੰਦਾ ਪ੍ਰਮਾਤਮਾ ਸਾਡੇ ਵਰਗੇ ਕਲਜੁਗੀਆਂ ਨੂੰ ਜ਼ਰੀਆ ਬਣਾ ਲੈਂਦੇ ਨੇ ਇਹ ਦੇਖੋ ਹਾਂਜੀ ਸਤਿ ਸ੍ਰੀ ਅਕਾਲ ਵੀਰੇ ਨਾ ਨਾ ਇਹਨੂੰ ਮਿਲੋ ਇਹਨੂੰ ਮਿਲੋ ਬਾਈ ਇਹ ਤੁਹਾਡਾ ਹੀ ਬੰਦਾ ਮਿਲੋ ਫਿਰ ਜੱਫੀ ਤਾਂ ਤੁਸੀਂ जी ਜੀ ਹੋ ਮੈਂ ਪਿਤਾ ਜੀ ਤੁਸੀਂ ਕੀ ਲੱਗਦੇ ਹੋ ਵੀਰੇ ਚਾਚਾ ਜੀ ਚਾਚਾ ਜੀ ਚਾਚਾ ਕਹਾਂ ਹੈ ਚਾਚਾ ਕਹਾਂ ਇੰਦਰ ਚਾਚਾ ਕੀ ਨਾਂ ਜੀ ਇਹਦਾ ਪੂਰਾ ਹਰਿੰਦਰ ਕੁਮਾਰ ਹਰਿੰਦਰ ਕੁਮਾਰ ਛੋਟਾ ਨਾ ਵੱਡਾ ਨਿੱਕਾ ਨਿੱਕਾ ਆ ਦੇਖੋ ਇਧਰ ਆ ਜਾਓ ਬੱਤ ਇੱਥੇ ਦੇਖੋ ਇਹ ਰਿਤੇੜਾ ਇੱਥੇ ਦੇ ਆਪਕੋ ਕੈਸੇ ਪਤਾ ਚੱਲਾ ਜਹਾ ਹਮਾਰੇ ਪਾਸ ਹੈ ਵੀਡੀਓ ਦੇਖਿਆ ਆਪਨੇ ਠੀਕ ਹੈ ਕਿਸੇ ਨੇ ਬਤਾਇਆ ਜਾਂ ਖੁਦ ਹੀ ਦੇਖ ਲਿਆ ਇਹ ਪਾਸ ਮੇਰੇ ਅੰਕਲ ਆਏ ਬਕੀਲ ਅੰਕਲ ਉਹਨਾਂ ਨੇ ਬਤਾਇਆ तो वो आए थे वहां पर घूमने के लिए मुहाली के अंदर तो उन्होंने हमको बताया कि वीडियो देख के आपका लड़का तो नहीं गया कितनी तारीख को घर से निकल गया था जी ठीक है ठीक है वही से आप इसको खून में बीमारी मिला हुआ है ना तो हुन आप इसका ख्याल रख पाओगे देखिए ऐसा इसके न बाजू पे आप टैटू बनवा के अपना नाम मोबाइल नंबर लिखवा दो यदि बार-बार घर से गुम भी जाएगा तो जल्दी मिल जाएगा जब इसकी बाजू ਪੇ नंबर लिखा होता हम तुरंत आपको फोन कर लेते वो भाई साहब जिन्होंने हमारे पास यहां भेजा है ना ये 30 तारीख को हमारे पास आया था जो अभी 30 निकल के, के गई है ना आज 9 तारीख हो गया है आज से 11 दिन पहले यहां पे आया था हमारे पास सतविंदर सिंह आकाशदीप सिंह करणवीर सिंह रविंदर सिंह माछीवाड़ा रोड वहां पे ना समरवाला से माछीवाड़ा को रोड जाता है खून पी रही थी इसकी झोक तो वहां से वो लेके आए बच्चे तो इसके बहुत सारी शरीर पे छोटी-छोटी चोटें लगी हुई थी जैसे खेतों में भाग रहा था जैसे तो हमने कोशिश की ऐसे पूछने का नाम पता ये कुछ बता नहीं पाया क्योंकि दिमाग से बिल्कुल ही 100% काम नहीं कर पा रहा है ना दिमाग इसका तो आप लोग आए धन्यवाद ਦਵਾਈ ਜਹਾਂ ਸੇ ਚਲੇਗੀ ਹਮਾਰੇ ਪਾਸ ਫਰੀਦਵਾਈ ਮਿਲੇਗੀ ਆਪਕੋ ਕੋਈ ਖਰਚਾ ਨਹੀਂ ਆਏਗਾ 1 ਮਹੀਨੇ ਦਾ ਦਵਾਈ ਦੇ ਦਿਆ ਕਰੇਗੇ 1 ਮਹੀਨੇ ਬਾਅਦ ਆਕੇ ਫਿਰ ਲੈ ਜਾਇਆ ਕਰਨਾ ਧੀਰੇ ਧੀਰੇ ਜੇ ਬਿਲਕੁਲ ਠੀਕ ਹੋ ਜਾਏਗਾ ਸਾਰੇ ਕਾਮ ਕਰੇਗਾ ਜੇ ਆਪਣੇ ਘਰ ਕੇ ਆਪਣੇ ਆਪ ਮੇ ਰਹੇਗਾ ਛੇ ਪਰ ਇਸਕਾ ਧਿਆਨ ਰੱਖੋ ਐਸੇ ਕਹੀਂ ਇਧਰ ਉਧਰ ਚਲਾ ਜਾਤਾ ਗਾੜੀ ਗੂੜੀ ਮੇ ਕਹੀਂ ਵੱਜ ਜਾਤਾ ਚੋਟ ਲੱਗ ਜਾਤੀ ਜਿਆਦਾ ਤਾਂ ਕਿਆ ਕਰਤੇ ਹੋ ਇੱਕ ਬਾਜੂ ਹੈ ਨੀ वो अब नहीं मिलेगा पुलिस में आपने रिपोर्ट लिखाया 26 7 26 तारीख को रिपोर्ट लिखाया आपने नहीं 6 तारीख को ये प्रिंट और तारीख ਰਣਾ ਚਾਰ ਮੋਟਰ ਬਿਕੁਰ ਨੇ ਆਪਣੇ ਵੱਲੋਂ ਪੂਰੀ ਹਨਾ ਕੋਸ਼ਿਸ਼ ਕੀਤੀ ਥਾਣੇ ਵੀ ਰਿਪੋਰਟ ਕਰਾਈ ਤੇ ਉਹਦੇ ਪੋਸਟਰ ਵੀ ਕਢਵਾ ਕੇ के ਕੇ ਲਾਏ ਪਰ ਪ੍ਰਮਾਤਮਾ ਨੇ ਜਰੀਆ ਸਾਨੂੰ ਬਣਾਉਣਾ ਸੀਗਾ ਸੱਚੇ ਪਾਤਸ਼ਾਹ ਨੇ ਇਹ ਡਿਊਟੀ ਸਾਡੇ ਤੋਂ ਪੂਰੀ ਕਰਾਉਣੀ ਸੀ ਇੱਧਰ ਆ ਜਾ ਕਰੋ ਪਿੱਛੇ ਕਾਹਤੋਂ ਖੜ੍ਹ ਜਾਨੇ ਆ ਕੇ ਵੀਰੇ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਇਹ ਪਰਿਵਾਰ ਦੇ ਨਾਲ ਚੱਲਿਆ ਆਪਣੇ ਘਰੇ ਪਾਪਾ ਕਾਹ ਹੈ ਪਾਪਾ ਤਾਪਾ ਕਾਹ ਹੈ ਕਾਹ ਹੈ ਪਾਪਾ ਹਰਿੰਦਰ ਨਿੱਕੇ ਪਾਪਾ ਕਾਹ ਹੈ ਪਾਪਾ ਕਾਹ ਹੈ ਪਾਪਾ ਜੇ ਪਾਪਾ ਹੈ ਜੇ ਪਾਪਾ ਹੈ ਚਲੋ ਵਾਹਿਗੁਰੂ ਬੇਰ ਕਨ ਅੱਜ ਜਨਮ सी ਸੀਗਾ ਜੀ ਇਸ ਕਲਯੁਗੀ ਸਰੀਰ ਨੂੰ 46 ਸਾਲ ਪੂਰੇ ਹੋ ਗਏ ਇੱਥੇ ਆਇਆ ਹਾਂ ਤੇ 7 ਸਾਲ ਹੋ ਗਏ ਗੁਰੂ ਦੀ ਕਿਰਪਾ ਹੋਈ ਨੂੰ ਸੇਵਾ ਲੱਗਿਆ ਨੂੰ ਕਰਨ ਤੇ ਅੱਜ ਜਨਮ ਦਿਨ ਵਾਲੇ ਦਿਨ ਵੀ ਗੁਰੂ ਨੇ ਕਿਰਪਾ ਕੀਤੀ ਹੈ ਸੇਵਾ ਲਈ ਹੈ ਬੱਚਾ ਆਪਣੇ ਘਰੇ ਚੱਲਿਆ ਆਪਣੇ ਪਰਿਵਾਰ ਚੱਲਿਆ ਅਰਦਾਸ ਕਰਿਓ ਕਿ ਠੀਕ ਹੋ ਕੇ ਚੰਗਾ ਜੀਵਨ ਬਤੀਤ ਕਰੇ ਆਖਰੀs ਵਾਸਤੇ ਕਰੇ ਇਸ ਤਰ੍ਹਾਂ ਸੇਵਾ ਲੈਂਦੇ ਰਹੇ ਉਹਨਾਂ ਵੀਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨੂੰ ਖਾਲੀ ਪਲਾਟ 'ਚ ਬੈਠੇ ਨੂੰ ਦੇਖ ਕੇ ਇੱਥੇ ਲੈ ਕੇ ਆਂਦਾ ਤੇ ਇਹਨੂੰ ਉਹਨਾਂ ਭੈਣਾ ਭਰਾਵਾਂ ਦਾ ਧੰਨਵਾਦ ਜਿਨ੍ਹਾਂ ਨੇ ਵੀਡੀਓ ਨੂੰ ਸ਼ੇਅਰ ਕੀਤਾ ਇਹਦੇ ਨੂੰ ਇਹਦੇ ਕਰਕੇ ਇਹਦੇ ਪਰਿਵਾਰ ਤੱਕ ਇਹ ਵੀਡੀਓ ਪਹੁੰਚੀ ਕੋ ਐਡਵੋਕੇਟ ਸਾਹਿਬ ਦਾ ਧੰਨਵਾਦ ਹਰ ਇੱਕ ਬੰਦਾ ਉਹ ਜਰੀਆ ਬਣਦਾ ਜਿਹੜਾ ਵੀਡੀਓ ਨੂੰ ਸ਼ੇਅਰ ਕਰਦਾ ਤੇ ਮਾਵਾਂ ਦੇ ਪੁੱਤ ਆਪਣੇ ਪਰਿਵਾਰਾਂ ਦੇ ਵਿੱਚ ਜਾਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ